بسم اللہ الرحمن الرحیم ڈاکٹر محمد اسلم نارو صاحب ਜਦੋਂ ਪਾਕਿਸਤਾਨ ਬਣਿਆ ਤੇ ਉਸ ਜ਼ਮਾਨੇ ਦੇ حوالے ਤੁਸੀਂ ਆਪਣੀਆਂ ਯਾਦਦਾਸ਼ਤਾਂ بیان ਕਰ ਰਹੇ ਸੀਗੇ ਬੜੀ ਤੁਹਾਡੀ ਜ਼ਿੰਦਗੀ ਭਰਪੂਰ ਹੈਗੀ ਆ ਮਥੈਤਾ ਹਿੰਦੁਸਤਾਨ ਤੁਸੀਂ ਦੇਖਿਆ ਪਾਕਿਸਤਾਨ ਤੁਸੀਂ ਦੇਖਿਆ ਫਿਰ ਤੁਸੀਂ ਜਰਮਨੀ ਚ ਗਏ ਉੱਥੇ ਪੜ੍ਹਦੇ ਰਹੇ ਉਸ ਤੋਂ ਬਾਅਦ ਤੁਸੀਂ ਜੌਬ ਵੀ ਕੀਤੀ ਜਰਮਨੀ ਵਿੱਚ ਵੀ ਅਮਰੀਕਾ ਵਿੱਚ ਵੀ ਓਵਰਸੀਜ਼ ਪਾਕਿਸਤਾਨੀ ਵੀ ਰਹੇ ਹੋ ਤਾਂ ਪਾਕਿਸਤਾਨ ਦੀ ਸਿਆਸਤ ਵਿੱਚ ਤੁਹਾਡਾ ਬੜਾ ਕਿਰਦਾਰ ਰਿਹਾ ਕੁਝ ਯਾਦਦਾਸ਼ਤਾਂ ਉਸ ਜ਼ਮਾਨੇ ਦੀ ਸਾਡੇ ਨਾਲ ਸ਼ੇਅਰ ਕਰੋਗੇ ਜੇ ਜਦੋਂ متحدہ ਪਾਕਿਸਤਾਨ متحدہ ਹਿੰਦੁਸਤਾਨ ਹੁੰਦਾ ਸੀ ਜਾਂ ਫਿਰ ਜਦੋਂ ਪਾਕਿਸਤਾਨ ਕਾਇਮ ਹੋਇਆ ਬੜੀਆਂ ਮੁਸ਼ਕਿਲਾਂ ਆਵਾਂ ਦੇ ਦੋਨੇ ਪਾਸੇ ਇਹ ਬੜੇ ਮਸਾਇਲ ਪੈਦਾ ਹੋਏ ਫਸਾਦਾਂਤ ਹੋਏ ਉਸ ਜਨਮ ਭੂਮੀ ਜਿਹੜਾ ਉਹ ਮਸ਼ਵੀ ਪੰਜਾਬ ਚ ਜਿਹੜਾ ਅਜੇ ਹਿੰਦੁਸਤਾਨ ਦਾ ਹਿੱਸਾ ਹੈ ਮੈਂ ਉੱਥੇ ਪੈਦਾ ਹੋਇਆ ਤੇ ਇਸ ਸਾਲ 1947 ਜਦੋਂ ਪਾਕਿਸਤਾਨ ਬਣਿਆ ਤੇ ਆਪਣੀ ਫੈਮਿਲੀ ਨਾਲ ਉੱਥੇ ਅਸੀਂ ਮਤਲਬ ਆ ਕਿ ਜਿਹੜਾ ਪਾਕਿਸਤਾਨ ਆ ਗਿਆ ਤੇ ਇਹ ਜਿਹੜੀ ਸਟੋਰੀ ਹੈ ਪਾਕਿਸਤਾਨ ਬਣਦੀ ਔਰ ਮੇਰੀ ਜ਼ਿੰਦਗੀ ਦੀ ਗਾਉਂ ਗਾਉਂ ਦਾ ਨਾਮ ਸੀ ਖੇੜੀ ਨੌਦ ਸਿੰਘ ਜ਼ਿਲ੍ਹਾ ਸੀ ਜ਼ਿਲ੍ਹਾ ਲੁਧਿਆਣਾ ਤੇ ਮਿਡਲ ਸਕੂਲ ਸੀ ਉਥੇ ਉਥੇ ਮਿਡਲ ਸਕੂਲ ਚ ਮੈਂ ਪੜਦਾ ਸੀ ਮੇਰਾ ਕਜ਼ਨ ਹੁੰਦਾ ਸੀ ਹਨੀਫ ਨਾਰੂ ਅਸੀਂ ਦੋਨੇ ਤਕਰੀਬਨ ਆਮ ਉਮਰ ਮੇਰੇ ਨਾਲੋਂ ਕੁਝ 10 ਮਹੀਨੇ ਜ਼ਿਆਦਾ ਉਮਰ 40 ਤੇ ਉਥੇ ਅਸੀਂ ਸਕੂਲ ਚ ਪੜਦੇ ਸੀ ਤੇ ਪਾਕਿਸਤਾਨ ਬਣਦੀਆਂ جنگ عظیم ਦੀਆਂ ਗੱਲਾਂ ਉਥੇ ਜਿਹੜੇ ਬਾਹਰ ਇੱਕ ਪਿੰਡ ਦੇ ਸਾਡੀ ਗਲੀ ਦੇ ਬਾਹਰ ਬਿਲਕੁਲ ਹੀ ਪੀਪਲੀ ਹੁੰਦੀ ਸੀ ਬੋੜਾ ਬੋੜਾ ਦਰਖਤ ਬੜੀ ਛਾਂ ਦਿੰਦਾ ਸੀ ਉਹ ਉਹਦੇ ਉੱਤੇ ਗਰਮੀਆਂ ਚ ਖਾਸ ਤੌਰ ਤੇ ਦੁਪਹਿਰ ਨੂੰ ਤੇ ਮੰਜੇ ਆਪਣੇ ਘਰੋਂ ਲਿਆ ਕੇ ਤੇ ਉਥੇ ਢਾ ਕੇ ਅਸੀਂ ਖੇਡਦੇ ਰਹਿੰਦੇ ਸਾਂ ਬਜ਼ੁਰਗ ਜਿਹੜੇ ਕਪਾ ਛਪਾ ਲਾਦੇ ਸਨ ਅਸੀਂ ਉਹਨਾਂ ਦੀ ਕੋਈ ਗੱਲਾਂ ਸੁਣਦੇ ਰਹਿੰਦੇ ਸਾਂ ਹਿੰਦੂ ਤੇ ਜੰਗ ਅਜ਼ੀਮ ਦੀਆਂ ਗੱਲਾਂ ਹੁੰਦੀਆਂ ਸੀ ਹਿਟਲਰ ਦੀ ਗੱਲ ਹੁੰਦੀ ਸੀ ਤੇ ਹਿਟਲਰ ਕਾਫੀ ਲੋਕਾਂ ਦੇ ਵਿੱਚ ਪਪੂਲਰ ਸੀ ਉਹਨੂੰ ਪਸੰਦ ਕੀਤਾ ਜਾਂਦਾ ਸੀ ਕਿ ਕਿਉਂਕਿ ਉਹ ਅੰਗਰੇਜ਼ਾਂ ਦੇ ਖਿਲਾਫ ਲੜ ਰਹੀ ਸੀ ਔਰ ਹਿੰਦੂਸਤਾਨੀ ਜਿਹੜੇ ਸਨ ਉਹ ਹਿੰਦੂਸਤਾਨ ਦੇ ਵਿੱਚ ਆਪਣੀ ਆਜ਼ਾਦੀ ਲਈ ਲੜ ਰਹੇ ਸੀ ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈਣ ਲਈ ਤੇ ਉਹ ਮਤਲਬ ਕਿ ਜਿਹੜੀ ਸਾਰੀ ਜ਼ਿੰਦਗੀ ਪਿੰਡ ਦੀ ਇੱਕ ਜ਼ਿੰਦਗੀ ਸੀ ਉਹਦਾ ਲਾਈਫ ਸੀ ਕਿਸਮ ਦੀ ਤੇ ਪਿੰਡ ਦੇ ਵਿੱਚ ਹੀ ਦਰਮਿਆਨ ਸਕੂਲ ਸੀ ਉੱਥੇ ਹਿੰਦੂ ਵੀ ਸਨ ਟੀਚਰ ਸਿੱਖ ਵੀ ਟੀਚਰ ਸਨ ਉਹਤੇ ਮੁਸਲਮਾਨ ਵੀ ਟੀਚਰ ਸਨ ਹੈ ਜੀ ਉਸਤਾਦ ਸਨ اور ਬੜੀ ਮਿਹਰਤ ਕਰਦੇ ਸਨ اور ਮੇ ਮੇਰੇ ਦਿਨ ਦਾ ਕੋਈ ਇਸ ਕਿਸਮ ਦਾ ਕਿਸੇ ਨੂੰ ਖਿਆਲ ਹੀ ਨਹੀਂ ਸੀ ਕਿ ਵੀ ਅਸੀਂ ਇੱਕ ਦਿਨ ਇੱਕ ਦੂਜੇ ਕੋਲੋਂ ਜੁਦਾ ਹੋ ਜਾਾਂਗੇ ਜਾਂ ਅਸੀਂ ਇਹ ਆਪਣਾ گاؤں ਆਪਣਾ ਸਕੂਲ ਇਹ ਆਪਣੀ ਜਿਹੜੀ ਸਾਰੀ ਇੱਥੇ ਦੀ ਜ਼ਿੰਦਗੀ ਹੈ ਇਹਨੂੰ ਛੱਡ ਕੇ ਸਾਨੂੰ ਕਿਸੇ ਹੋਰ ਪਾਸੇ ਜਾਣਾ ਪਏਗਾ ਇਸ ਚੀਜ਼ ਦਾ ਕਿਸੇ ਨੂੰ ਖਿਆਲ ਹੀ ਨਹੀਂ ਸੀ ਹਾਲਾਂਕਿ ਪਾਕਿਸਤਾਨ ਮੂਵਮੈਂਟ ਸੀ ਜਿਹੜੀ ਉਹ ਪਾਕਿਸਤਾਨ ਬਣਦੀ ਤਹਿਰੀਕ ਸੀ ਜਿਹੜੀ ਉਹਦੇ ਵੀ ਉੱਥੇ ਮੈਨੂੰ ਯਾਦ ਆ ਦੇ ਕੇ ਸਨ 76 ਦੇ ਜਿਹੜਾ ਇਲੈਕਸ਼ਨ ਸੀ ਜਿਹਦੇ ਵਿੱਚ ਫਿਰ ਇਹ ਪੰਜਾਬੀਆਂ ਨੇ ਪੰਜਾਬ ਦੇ ਸੂਬੇ ਦੇ ਵਿੱਚ ਮੁਸਲਮਾਨ ਲੀਗ ਨੂੰ ਵੋਟ ਦੇ ਕੇ ਜਿਹੜਾ ਕਾਫੀ ਸੀਟਾਂ ਇਹਨਾਂ ਨੂੰ ਦਿਵਾ ਦਿੱਤੀਆਂ ਕਿ ਉਹਦੀ ਵਜ੍ਹਾ ਨਾਲ ਫਿਰ ਇਹ ਹੈ ਕਿ ਇਹ ਤੋਪਾ ਦਾ ਚੱਲਿਆ ਕਿ ਵੀ ਪਾਕਿਸਤਾਨ ਬਣੇਗਾ ਔਰ ਪੰਜਾਬ ਵੀ ਉਹਦਾ ਹਿੱਸਾ ਹੋਏਗਾ ਲੇਕਿਨ ਉਸ ਵਕਤ ਇਹ ਵਾਅਦਾ ਨਹੀਂ ਸੀ ਵੀ ਸਾਡਾ ਜਿਹੜਾ ਪਿੰਡ ਹੈ ਸਾਡਾ ਜਿਹੜਾ ਜ਼ਿਲ੍ਹਾ ਹੈ ਇਹ ਅਸੀਂ ਸਮਝਦੇ ਤਾਂ ਵੀ ਪਾਕਿਸਤਾਨ ਚ ਜਾਏਗਾ ਲੇਕਿਨ ਇਹ ਕੋਈ ਵਾਅਦਾ ਨਹੀਂ ਸੀ ਵੀ ਇਹ ਕਿਸ ਤਰਫ ਜਾਏਗਾ ਤੇ ਲੇਕਿਨ ਉਹਦੇ ਨਾਲ ਨਾਲ ਫਿਰ ਜਦੋਂ ਇਹ ਸਾਰਾ ਸਿਲਸਿਲਾ ਅੱਗੇ ਵਧਦਾ ਗਿਆ ਹਿੰਦੁਸਤਾਨ ਦੀ ਤਕਸੀਮ ਦਾ ਪਾਕਿਸਤਾਨ ਦੇ ਦੋਸਤਾਂ ਦੇ ਵਿੱਚ ਤੇ ਇਹ ਜਿਹੜੀ ਕਮਿਊਨਿਟੀ ਸਰ Hindu, Muslim, Sikh ਇਹਨਾਂ ਦੇ ਅੰਦਰ ਵੀ ਜਿਹੜਾ ਹੈ ਨਾ ਕੁਝ اختلافات ਪੈਦਾ ਹੋਏ ਜਿਹਦਾ ਜ਼ਿਕਰ ਮੈਂ ਬਾਅਦ ਚ ਕਦੇ ਕਰਾਂਗਾ ਕਿ اختلافات ਹਨ ਤੇ ਉਹਦੇ ਵਿੱਚ ਫਿਰ ਪਿੰਡ ਦੇ ਵਿੱਚ ਮੈਂ ਬਜ਼ੁਰਗਾਂ ਦੀਆਂ ਗੱਲਾਂ ਸੁਣ-ਸੁਣ ਕੇ ਜਰਮਨੀ ਦੀਆਂ ਗੱਲਾਂ, ਇੰਗਲੈਂਡ ਦੀਆਂ ਸੁਣਨਾ, ਜੰਗ ਦੀਆਂ ਗੱਲਾਂ ਯਾਨੀ ਇੱਥੇ ਤੱਕ ਇੱਕ ਹਰੀਫ ਨਾਰੂ ਦੇ ਵਾਲਦ ਸਾਹਿਬ ਮੇਰੇ ਜਿਹੜੇ ਤਾਇਰ ਸਨ ਉਹ ਪਹਿਲੀ ਜੰਗ-ਏ-ਅਜ਼ੀਮ ਦੇ ਵਿੱਚ ਲੜੇ ਸਨ ਭਰਤੀ ਹੋ ਗਏ ਸਨ ਔਰ ਸਾਡੀ ਜਿਹੜਾ ਖਾਨਦਾਨ ਸੀ ਉਹਦੇ ਵਿੱਚ ਵੀ ਬਦਲਾ ਕੇ ਤਕਰੀਬਨ ਹਰ ਫੈਮਿਲੀ ਦਾ ਬੰਦਾ ਇੱਕ ਉਹਦੇ ਵਿੱਚ ਜ਼ਰੂਰ ਸੀ ਫੌਜ ਦੇ ਵਿੱਚ ਖੈਰ ਬਾਦੀ ਬਾਅਦ ਅਬ ਜ਼ਿਕਰ ਇਹਦਾ ਵੀ ਕੀਤਾ ਜਾਏਗਾ ਬਕਸਰ ਤੇ ਫਸਾਦ ਆ ਸ਼ੁਰੂ ਹੋ ਗਏ ਦੋਸਤਾਨ ਦੇ ਵਿੱਚ ਤੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰਤਾ ਹਮਲੇ ਸ਼ੁਰੂ ਕਰ ਦਿੱਤੇ ਤੇ ਇੱਕ Eid ਦਾ ਦਿਨ ਸੀ ਤੇ Eid ਦੇ ਦਿਨ ਸਵੇਲੇ ਖਰਚਾ ਇਹ ਚੀਜ਼ ਦਾ ਸੀ ਕਿ ਨਮਾਜ਼ ਪੜਦੇ ਆ ਕੋਈ ਸਿੱਖ ਜਿਹੜੇ ਦਾ ਕੋਈ ਹਮਲਾ ਨਾ ਕਰ ਦੇਣ ਮਾਚਰ ਦੇ ਵਿੱਚ ਜਿਹੜਾ ਸੀ ਉਹ ਇੱਕ ਮੁਸਲਮਾਨਾਂ ਦੇ ਆਪਣੇ ਤੌਰ ਦੇ ਉੱਤੇ ਕਨ ਨमाज ਦੇ ਜਿੱਥੇ ਹੋ ਰਹੀ ਦੀ ਨमाज ਉਥੇ ਪਹਲਾ ਲਾਇਆ ਆਪਣਾ ਕੁਛ ਕੁਛ ਜਿਹੜੇ ਯੋਧੇ ਜਿਹੜੇ ਮੇਰੇ ਵੱਲ ਸਾਹਿਬੀ ਸ਼ਾਮਲ ਸਨ ਔਰ ਇਧਰ ਉਧਰ ਕੋਈ ਛੋਟੇ ਮੋਟੇ ਉਹਨਾਂ ਨੂੰ ਗੱਡਣੇ ਛੰਡੇ ਅਗਰ ਕੋਈ ਉਹਨਾਂ ਕੋਲ ਉਹਨਾਂ ਕੋਲ ਰੇਂਜ ਹੋ ਸਕਦੇ ਸੀ ਵੀ ਉਹਨਾਂ ਨੇ ਰੱਖੇ ਸਨ ਕਿ ਅਗਰ ਕੀ ਬਾਬਲਾ ਹੁੰਦਾ ਤੇ ਫਿਰ ਤਾਂ ਕਿ ਉਸ ਨੂੰ ਰੋਕਿਆ ਜਾ ਸਕੇ ਐਸੀ ਤਰ੍ਹਾਂ ਕੰਝਿਆ ਕੋਲ ਤਲਵਾਰਾਂ ਵੀ ਸਨ ਹੈ ਜੀ ਤੇ ਉਹ ਕਿਥੋਂ ਲੰਘਿਆ ਸੀ ਮੈਨੂੰ ਨਹੀਂ ਪਤਾ ਤੇ ਉਹੀ ਕੋਠੇ ਸਿੱਖ ਜਿਹੜਾ ਸੀ ਨਾ ਮਾਜਿਦ ਕੋਲੋਂ ਕਿਤੇ ਲੰਘ ਰਿਹਾ ਸੀ ਸਾਈਕਲ ਤੇ ਉਹ ਕਿਸੇ ਹੋਰ ਪਿੰਡ ਦਾ ਸੀ ਉੱਥੇ ਜਾ ਰਿਹਾ ਸੀ ਉਹ ਕਿਤੇ ਸ਼ੋਰ ਪੈ ਗਿਆ ਜੀ ਕਿ ਆਮਲਾ ਹੋਣ ਵਾਲਾ ਆਮਲਾ ਹੋਣ ਵਾਲਾ ਸਿੱਖ ਉਹ ਤੇ ਮੁਸਲਮਾਨਾਂ ਨੇ ਉਹ ਮਾਜਿਦ ਚੋਂ ਨਿਕਲ ਕੇ ਉਹਨੂੰ ਕੁੱਟ ਛੱਡਿਆ ਹੈ ਜੀ ਔਰ ਉਹਨੂੰ ਜ਼ਖਮੀ ਕਰਤਾ ਉਹ ਆਪਣੇ ਪਿੰਡ ਚਲਾ ਗਿਆ ਵਾਪਸ ਉਹਦੇ ਪਿੰਡ ਦੇ ਵਿੱਚ ਵੀੜਾ ਅਸੀਂ ਬੜਾ ਗਮਾ ਗੁੱਸਾ ਸਿੱਕਾ ਦੇ ਵਿੱਚ ਕਿ ਵੀ ਇਹ ਜਿਹੜੇ ਮੁਸਲਮਾਨ ਨੇ ਕਿਹੜੀ ਨੌ ਸਿੰਘ ਦੇ ਉਹਨਾਂ ਨੇ ਸਾਨੂੰ ਜਿਹੜਾ ਇਹ ਸਾਲਤ ਦੇ ਵਿੱਚ ਪਹਚਾਇਆ ਕਿ ਸਾਡੇ ਬੰਦੇ ਨੂੰ ਬੇਗੁਨਾਹ ਨੂੰ ਕੁੱਟ ਛੜਿਆ ਉਹ ਪੂਰਾ ਇੱਕ ਬਜਵਾ ਬਣ ਕੇ ਮਤਲਬ ਅਗੇ ਜਿਹੜਾ ਨਾ ਸਾਡੇ ਪਿੰਡ ਤੇ ਹਮਲਾ ਕਰਨ ਲਈ ਬਰਜ਼ ਬੋ ਕੇ ਹਥਿਆਰ ਲੈ ਕੇ ਜੋ ਵੀ ਉਹਨਾਂ ਕੋਲ ਹੈ ਸਨ ਜ਼ਿਆਦਾਤਰ ਨੈਜ਼ੇ ਤੇ تلوارਾਂ ਹੀ ਹੁੰਦੀਆਂ ਸੀ ਉਹਨਾਂ ਕੋਲ ਕੋਈ ਦੋ ਨਾਲੀ ਬੰਦੂਕ ਵੀ ਮਲੂਕਾ ਦੀ ਉਹ ਵੀ ਪਤਾ ਨਹੀਂ ਕਿਸੇ ਕੋਲ ਹੈ ਸੀ ਕਿ ਨਹੀਂ ਸਾਰੇ ਪਿੰਡ ਸੀ ਜਿਹੜਾ ਮੁਸਲਮਾਨ ਉਹ ਆਪਣੇ ਘਰਾਂ 'ਚ ਬਕਾਇਏ ਹੋ ਗਏ ਤੇ ਛੱਤ ਤੇ ਖੜੇ ਹੋ ਗਏ ਮਤਲਬ ਆ ਕਿਤੇ ਦੂਰੋਂ ਨਜ਼ਰਾਂ ਦੇ ਸਾਨੂੰ ਲੋਕ ਸਿੱਖ ਲੇਕਿਨ ਬਾਹਰ ਬਦਲੇ ਹਰ ਕੋਈ ਆਪਣਾ ਤਾਲੇ ਲਾ ਕੇ ਅੰਦਰ ਬਹਿ ਗਿਆ ਇੱਕ ਸਾਡੇ ਪਿੰਡ ਦਾ ਇੱਕ ਸਿੱਖ ਸੀ ਖੇੜੀ ਨੌਹ ਸਿੰਘ ਜਿਹੜਾ ਇਹ ਰਣਜੀਤ ਸਿੰਘ ਦਾ ਦਾਦਾ ਸੀ ਜਿੱਤੇ ਗਿਸਤੀ ਤੋਂ ਦੇਖਿਆ ਔਰ ਉੱਥੇ ਨੌਹ ਸਿੰਘ ਬਹੁਤ ਵੱਡਾ ਜ਼ਗੀਰਦਾਰ ਸੀ ਔਰ ਨਹਿਰੂ ਨੇ ਵੀ ਆਪਣੀ ਉਹ ਹੀ ਕਿਤਾਬ ਜਿਹੜੀ ਡਿਸਕਵਰੀ ਆਫ ਇੰਡੀਆ ਦੇ ਵਿੱਚ ਉਹਦਾ ਜ਼ਿਕਰ ਕੀਤਾ ਨੌਹ ਸਿੰਘ ਦਾ ਇਹਦਾ ਜ਼ਿਆਦਾ ਨਹੀਂ ਉਹਨੇ ਇੱਕ ਕਿਲਾ ਬਣਾਇਆ ਸੀ ਰੀਮਯਾਰ ਖਾ ਬੜਾ ਇਤਿਹਾਸਿਕ ਕਿਲਾ ਸੀ ਉਹ ਬਰਾਦਰੀ ਬਣੀ ਸੀ ਉੱਥੇ ਜਾ ਕੇ ਅਸੀਂ ਖੇਡਦੇ ਹੁੰਦੇ ਸੀ ਆਪ ਕੋਈ ਫੁੱਟਬਾਲੀ ਵਾਲ ਖੇਡਦੇ ਤਾਂ ਕੋ ਦੂਸਰੀ ਖੇਲਾ ਫਿਰ ਉੱਥੇ ਇੱਕ ਬਹੁਤ ਖੂਬਸੂਰਤ ਤਲਾਬ ਉਹਨੇ ਬਣਾਇਆ ਸੀ ਉਹ ਤਲਾਬ ਦੇ ਛਾਲਾ ਮਾਰ ਕੇ ਨਹਾਦੇ ਵੀ ਸੀ ਤੇ ਫਿਰ ਸੁਮਾਦੀ ਵਗੈਰਾ ਉਹਨਾਂ ਦੀ ਹੈ ਸੀ ਦੂਸਰੀ ਤੇ ਇਸ ਤਰ੍ਹਾਂ ਦੀ ਹਿਸਟੋਰੀਕਲ ਬਤਲਾ ਕੇ ਦੈਟ ਵਾਸ ਅ ਹਿਸਟੋਰੀਕਲ ਪਲੇਸ ਜਿਹੜੀ ਕਿਹੜੀ ਨਾਉ ਸਿੰਘ ਜੀ ਜਿਹਦਾ ਜ਼ਿਕਰ ਮੈਂ ਤਫਸੀਲ ਜ ਕਰਾਂਗਾ ਕੋ ਚੌਦੀ ਮਤਲਬ ਕਿ ਮੈਂ ਇਕੱਠਾ ਕਰਾਂਗਾ ਮਾਲੂਮਾਤ ਸਾਰੀ ਇਨਫੋਰਮੇਸ਼ਨ ਪਿੰਡ ਦੇ ਮਤਲਕ ਇਰੀਗੇਸ਼ਨ ਸੀ ਜਿਹੜੀ ਮੈਂ ਮੈਂਸ਼ਨ ਕਰਦਾ ਜਾਵਾ ਲੋਕਾਂ ਦੀ ਛੋਟੇ ਛੋਟੇ ਕਿਤੇ ਸਭ ਜ਼ਮੀਨ ਦੇ ਕੋਈ 비 ਗਾ ਦੋ 비 ਗਏ ਕੋਈ ਚਾਰ 비 ਗਏ ਤੇ ਉਹ ਕੂਹੇ ਦੇ ਨਾਲ ਹੁੰਦੇ ਸੀ ਕੂਹਾਂ ਦੇ ਨਾਲ ਜਿਹੜਾ ਕੂ ਕਹਿੰਦੇ ਸਨ ਅੰਜੀਨਾਂ ਨੂੰ ਟੰਡਾ ਲੱਗੀ ਹੁੰਦੀ ਸੀ ਤੇ ਬੈਲ ਬੈਲ ਉਹਨਾਂ ਨੂੰ ਚਲਾਦੇ ਸਨ ਬੜਾ ਹੀ ਸਾਫ ਸ਼ਫਾ ਪਾਣੀ ਪੀਣ ਲਈ ਵੀ ਇਰੀਗੇਸ਼ਨ ਲਈ ਵੀ ਸਰਾਬ ਕਰ ਕਹੇ ਤਾਂ ਉਹ ਸਰਾਬ ਸਰਾਬ ਕਰਨ ਲਈ ਵੀ ਤੇ ਬਾਤ ਖੂਬ ਸੂਰਤ ਔਰ ਖੇਤ ਲੈ ਲਹਾਂ ਦੇ ਹੁੰਦੇ ਸਨ ਤੇ ਫਸਲਾਂ ਬੜੀਆਂ achੀਆਂ ਹੁੰਦੀਆਂ ਸੀ ਬਾਰਸ਼ਾ ਬੜੀਆਂ achੀਆਂ ਹੁੰਦੀਆਂ ਸੀ ਤੇ ਪਿੰਡ ਦੇ ਚ ਬੜਾ ਬਾਈ ਚ ਚਾਰਾ ਸੀ ਹੈ ਜੀ ਤੇ ਬਤਲਾ ਕੇ ਮੁਸਲਮਾਨ ਹਿੰਦੂ ਸਿੱਖ ਸਾਰੇ ਆਪਣੀਆਂ ਔਰਤਾਂ ਨੂੰ ਇੱਕ ਇੱਕ ਅੱਛਾ ਸਲੂਕ ਕਰਦੇ ਸਨ ਸਾਦੇ ਨਾਲ ਗੁਫਤਗੂ ਕਰਦੇ ਸਨ ਔਰਤਾਂ ਜਿਹੜੀਆਂ ਸਨ ਮਸਲਮਾਨਾਂ ਦੀਆਂ ਇਨੁਆਨੀਆ ਜਾਂ ਸਿੱਖਾਂ ਦੀਆ ਉਹ ਕੁੰਡ ਕੱਢਦੇ ਹੁੰਦੇ ਅਸੀਂ ਬਤਲਾ ਕੇ ਅਗਰ ਹੁਣ ਬਾਜ਼ਾਰ ਜਿਹੜਾ ਹੈ ਉੱਥੇ ਬਾਜ਼ਾਰ ਸੀ ਉਹਦੇ ਚ ਕੋਈ ਔਰਤ ਆ ਰਹੀ ਹੈ ਮੁਸਲਮਾਨ ਹੈ ਜਾਂ ਕੋਈ ਹੋਰ ਹੈ ਉਹ ਕੁੰਡ ਕੱਢ ਕੇ ਬਤਲਾ ਜੇ ਕੋਈ ਹਿੰਦੂ ਹੈ ਤੇ ਕੁੰਡ ਕੱਢ ਕੇ ਅੱਗੇ ਜਾਂਦੀ ਸੀ ਇੱਕ ਔਰਤ ਹੈ ਇਸ ਕਿਸ ਨੂੰ ਮਤਲਬ ਅਗੇ ਜੀ ਜ਼ਿੰਦਗੀ ਸੀ ਉਹਦੀ ਤੇ ਉਹ ਪਿਪਲੀ ਅੱਗੇ ਬੜਾ ਕੱਠ ਰਹਿਦਾ ਸੀ ਸਾਰਾ ਦਿਨ ਸ਼ਾਮ ਨੂੰ ਅਸੀਂ ਜਾਣਾ ਸੂਰਜ ਚੁੱਪਣ ਦੇ ਬਾਅਦ ਉੱਪਰਲੀ ਥੱਲੇ ਆਦੀ ਬੜਾ ਖੇਡਣਾ ਹੈ ਜਿਹੜੀ ਆ ਪੁਰਾਣੀ ਪੰਜਾਬੀ ਦੀਆਂ ਖੇਡਾਂ ਹੁੰਦੀਆਂ ਨੇ ਹਾਂਜੀ ਤੇ ਉਹ ਖੈਰ ਉਹ ਜਿਹੜਾ ਸੰਤੋਖ ਸਿੰਘ ਸੀ ਉਹ ਕਿਲੇ ਦਾ ਜਿਹੜਾ ਰਹਿੰਦਾ ਸੀ ਉਹ ਇੱਕ ਉਹਦਾ ਨੌਬ ਸਿੰਘ ਦਾ ਕੋਈ ਪੁਰਾਣਾ ਚਲਦਾ ਕੋਈ ਰਿਸ਼ਤੇਦਾਰ ਉਹਦੀ ਪੀੜ੍ਹੀ ਚ ਚਲੇ ਆ ਰਿਹਾ ਸੀ ਉਹਦੀ ਬੜੀ ਦੋਸਤੀ ਸੀ ਮੁਸਲਮਾਨਾਂ ਨਾਲ ਸਾਰਿਆਂ ਨਾਲ ਔਰ ਬੜਾ ਮਦਦਗਾਰ ਹੁੰਦਾ ਸੀ ਉਹ ਬੇਸ਼ੱਕ ਤੇ ਬੜੀ ਪਿਆਰ ਮੁਹੱਬਤ ਨਾਲ ਮਿਲਦਾ ਸੀ ਉਹਨੂੰ ਜਦੋਂ ਪਤਾ ਚੱਲਿਆ ਕਿ ਇਸ ਤਰ੍ਹਾਂ ਉਹ ਆ ਰਹੇ ਨੇ ਪਿੰਡ ਦੇ ਹਮਲਾ ਕਰਨ ਲਈ ਉਹ ਉੱਥੇ ਚਲਾ ਗਿਆ ਉਹਨਾਂ ਨੂੰ ਉਹਨੇ ਪਿੰਡ ਤੋਂ ਪਹਿਲੇ ਰੋਕ ਲਿਆ ਸਾਰਿਆਂ ਨੂੰ ਔਰ ਉਹਨਾਂ ਨੂੰ ਅਸਲ ਸਟੋਰੀ ਦੱਸੀ ਕਿ ਇਸ ਤਰ੍ਹਾਂ ਉਹਨਾਂ ਨੇ ਗਲਤੀ ਹੋਰਾਂ ਕੋਲ ਹੋ ਗਈ ਤੇ ਇਸ ਹਾਲਾਤ ਨੇ ਉਹਨੇ ਫਿਰ ਕਿਹਾ ਵੀ ਅਗਰ ਤੁਸੀਂ ਅੱਗੇ ਜਾਣਾ ਫਿਰ ਮੇਰੀ ਲਾਸ਼ ਲਾ ਕੇ ਜਾਣਾ ਫਿਰ ਉਹ ਸਾਰੇ ਵਾਪਸ ਹੋ ਗਏ ਉਹ ਆਬਲਾ ਸੀ ਜਿਹੜਾ ਟਲ ਗਿਆ ਤੇ ਇੰਨੇ ਦਿਨ ਬਾਅਦ ਵੀ ਮੈਂ ਗੱਲ ਕਰਨਾਂ ਕਿ ਇੰਨੇ ਦਿਨ ਬਾਅਦ ਤੇ ਇਸ ਤਰ੍ਹਾਂ ਜਿਹੜਾ ਹੋਣ ਲੱਗਾ ਸੀ ਕਦੂ ਸਾਹਿਬ ਤੁਹਾਨੂੰ ਵੀ ਮੁਖਤਮ ਕਰਦੇ ਜਾਵਾਂ ਮੈਂ ਹਾਂ ਜੀ ਤੇ ਇੱਕ ਦਿਨ ਜਦੋਂ ਅਸੀਂ ਆਪਣੇ گاؤں ਚੋਂ ਪਿੰਡ ਚੋਂ ਨਿਕਲਦੇ ਹਾਂ ਜੀ ਮੈਨੂੰ ਯਾਦ ਹੈ ਕਿ ਮੇਰੇ ਵਾਰਿਸ ਸਾਹਿਬ ਅਸੀਂ ਇੱਕ ਬੱਸੀ ਸੀ ਨਾਲ ਇੱਕ ਬੜਾ ਵੱਡਾ ਸ਼ਹਿਰ ਜਿਹਨੂੰ ਬੱਸੀ ਪਠਾਨਾ ਕਹਿੰਦੇ ਸਨ ਹਾਂ ਜੀ ਬਸੀ ਪਟਾਣਾ ਰਿਆਸ ਪਟਿਆਲੇ ਵਿੱਚ ਸੀ ਬੜਾ-ਬੜਾ ਜ਼ਿਲ੍ਹਾ ਸੀ ਉਹ ਬੜੀ ਖੂਬਸੂਰਤ ਜਗ੍ਹਾ ਸੀ ਬਸੀ ਪਟਾਣਾ ਹੈ ਔਰ ਉਹ ਜਿਹੜੀ ਉੱਥੇ ਅਸੀਂ ਆਪਣੀ ਜਦੋਂ ਸਲਾਨਾ ਇਮਤਿਹਾਨ ਦੇ ਬਾਅਦ ਪਾਸ ਹੋ ਜਣਾ ਅਗਲੀ ਕਲਾਸ ਜਾਣਾ ਅਸੀਂ ਉਦੋਂ ਕਿਤਾਬਾਂ ਖਰੀਦਣ ਤਾਂ ਜਾਗੇ ਬਸੀ ਤੋਂ ਹੈ ਹੋਰ ਸਾਨੂੰ ਐਸਾ ਕੋਈ ਸ਼ਹਿਰ ਨਜ਼ਦੀਕ ਕੋ ਨਹੀਂ ਸੀ ਔਰ ਅਸੀਂ ਉਹ ਕਿਤਾਬਾਂ ਲੈ ਆਣੀ ਆ ਫਿਰ ਇਹ ਦਾ ਜ਼ਿਕਰ ਬਾਅਦ ਡਿਟੇਲ ਚ ਕਰਾਂਗਾ ਉਹਦੀ ਅਸੀਂ ਜਿਲਦ ਬਨਣੀ ਆ। ਲੇਟੀ ਬਨਾਨੀ ਹੈ ਜੀ। ਤੇ ਇੱਥੇ ਤੱਕ ਕਿ ਅਸੀਂ ਸਿਆਹੀ ਆਪਣੀ ਖੁਦ ਬਣਾਦੇ ਸੀ। ਪਟੀਆਂ ਦੇ ਲਿਖਦੇ ਸੀ। ਕਲਮਾ ਆਪਣੀ ਖੁਦ ਘੜਦੇ ਸੀ। ਹੈ ਜੀ। ਤੇ ਉਹਨੂੰ ਕਿਤਾਬਾਂ ਦੀ ਜਿਲਦ ਅਸੀਂ ਬਨਣੀ ਆ। ਫਿਰ ਇਹ ਆ ਗਿਆ ਅਗਲੇ ਸਾਲ ਉਹ ਕਿਤਾਬਾਂ ਉਹ ਦੀਆਂ ਜਿਹੜਾ ਅਗਲੇ ਪਿੱਛੋਂ ਸਾਡੇ ਆ ਰਹੇ ਸਟੂਡੈਂਟ ਨੂੰ ਉਹਨਾਂ ਨੂੰ ਦੇ ਦੇਣੀ ਹੈ ਜੀ। ਬਿਲਕੁਲ ਉਹਨਾਂ ਨੂੰ ਅਸੀਂ ਇੱਥੇ ਰਮੈ ਫੂਦ ਰੱਖਣਾ ਕਿਤਾਬਾਂ ਨੂੰ। ਐਨੀਵੇ ਤੇ ਉਹ ਟੇਗ ਦਿਨ ਨੂੰ ਸ਼ਾਮ ਦਾ ਵੇਲਾ ਸੀ ਅਸਰ ਦਾ ਵੇਲਾ ਹੋਣਾ ਬਾਜ਼ਾਰ ਦੇ ਵਿੱਚ ਇੱਕ ਸਿੱਖ ਜਿਹੜਾ ਕਾਰਪੈਂਟਰ ਸੀ ਗਾਲਵਾਲੋ ਹੈ ਜੀ ਉਹ ਆਇਆ ਖੰਨੇ ਤੋਂ ਖੰਨਾ ਸੀ ਜਿਹੜਾ ਸਾਡੇ ਕੋਲੋਂ 7-8 ਕੋਹ ਸੀ ਸਾਡੀ ਪਿੰਡ ਦੇ ਤਹਿਸੀਲ ਸੀ ਸਬਰਾਲਾ ਜ਼ਿਲ੍ਹਾ ਲੁਧਿਆਣਾ ਖੰਨਾ ਜਿਹੜਾ ਲੁਧਿਆਣੇ ਸੀ ਸ਼ਹਿਰ ਸੀ ਵੱਡਾ ਉਹ ਆਇਆ ਉਹਨੇ ਬਤਲਾ ਕਿ ਸਾਈਕਲ ਦੇ ਉੱਤੇ ਆਦੇ ਜਾਂਦੇ ਸਾਂ ਹੈ ਅਸੀਂ ਪੈਦਲ ਜਾਂਦੇ ਸਾਂ ਬੱਸੀ ਤੇ ਮੇਰੇ ਵਾਣਦ ਸਾਹਿਬ ਜਿਹੜੇ ਸਨ ਉਹ ਸਾਈਕਲ ਤੇ ਚਲੇ ਜਾਂਦੇ ਸਨ ਹੈ ਅਸੀਂ ਵੀ ਫਿਰ ਉੱਥੇ ਸਾਈਕਲ ਸਕੂਲ ਛੋਟੇ ਹੁੰਦੇ ਸਿਖਲੇ ਅਸੀਂ ਪਿੰਡ ਦੇ ਵਿੱਚ ਹੀ ਹੈ ਜੀ ਤਾਂ ਪਹਿਲੇ ਉਹ ਕਾਟੀ ਤੇ ਚੜ ਕੇ ਤਾਂ ਨਹੀਂ ਸੀ ਐਵੇਂ ਬਤਲਾ ਕਿ ਉਹਦੇ ਵਿੱਚੋਂ ਪੈਰ ਪਾ ਕੇ ਨਾ ਤੇ ਉਹਨੂੰ ਚਲਾਣਾ ਜਗਵੀ ਤੁਕ ਵੀ ਹੋ ਜਾਂਦਾ ਸੀ ਤੇ ਉੱਥੇ ਫਿਰ ਅਸੀਂ ਜਿਹੜਾ ਮੇਰੇ ਵਾਲਦ ਸਾਹਿਬ ਕੁਝ ਹਿੰਦੂਆਂ ਦੇ ਨਾਲ ਵਸੀ ਗਏ। ਤੋਂ ਜੋ ਉਹਨਾਂ ਨੂੰ ਫਿਰ ਜਿਹੜੇ ਦੋਸਤ ਜਿਹੜੇ ਨਾਲ ਸਨ ਹਿੰਦੂ ਨਾਲੋਂ ਸਿੱਖ ਵੀ ਬਨਾਲ ਸੀ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਮੁਬਾਰਕ ਅਲੀ ਕਹਿ ਕੇ ਨਹੀਂ ਬੁਲਾਣਾ। ਅਸੀਂ ਤੁਹਾਨੂੰ ਆਖਾਂ ਜਦੋਂ ਵੀ ਤੁਹਾਨੂੰ ਐਡਰੈਸ ਕੋਈ ਬੰਦਾ ਰਸਤੇ 'ਚ ਮਿਲ ਜਾਂਦਾ ਕੁਛ ਇਹ ਕਿਹਾ ਹਿੰਦੂ ਜਿਹੜਾ ਕਿ ਮੁਸਲਮਾਨਾਂ ਦੇ ਖਿਲਾਫ ਹੈ ਨਾ। ਅਸੀਂ ਤੁਹਾਨੂੰ ਫਿਰ ਉਹ ਅਗਰ ਤੁਸੀਂ ਵੀ ਵਿੱਚ ਹੋ ਸਾਡੇ ਨਾਲ ਹੋਗੇ ਤਾਂ ਅਸੀਂ ਤੁਹਾਨੂੰ ਆਖਾਂਗੇ ਪੰਡਤ ਜੀ ਹੈ ਜੀ ਤੇ ਤਾਂ ਕਿ ਉਹਨਾਂ ਨੂੰ ਨਾ ਪਤਾ ਚੱਲੇ ਤੇ ਇਸ ਤਰ੍ਹਾਂ ਇੱਕ ਗਾਇਰ ਵਿੱਚ ਮੈਂਸ਼ਨ ਕਰਦੇ ਜਾ ਰਹੇ ਆ ਫਿਰ ਉਹ ਗਾਇਰ ਉਹ ਜਿਹੜਾ ਫਿਰ ਕਾਰਪੈਂਟਰ ਸੀ ਉਹਨੇ ਸਟੋਰੀ ਦਰਸੀ ਖੰਨੇ ਦੀ ਵੀ ਆਖੰਨ ਨੂੰ ਅਗਲਾ ਆਤੀ ਕਾਫੀ ਲੋਕੀ ਮਾਰ ਛੱਡੇ ਨੇ ਉੱਥੇ ਮੁਸਲਮਾਨ ਤੇ ਉਹ ਸਾਰੀ ਖਬਰ ਪਿੰਡੇ ਦੇ ਮੈਂ ਉੱਥੇ ਖੁਰਸੂਣ ਰਿਆ ਜਉਨੀ ਗੱਲ ਉਹ ਹੈ ਜੀ ਗਾਲਬ ਨੂੰ ਨਾਲ ਇੱਕ ਜੁਵਲਰ ਦੀ ਦੁਕਾਨ ਸੀ ਸੁਨਾਰ ਦੀ ਤੂੰ ਸਾਰੇ ਲੋਕ ਜਦੋਂ ਮਤਲਬ ਖਬਰ ਫੈਲੀ ਤਾਂ ਘਰਾਂ ਨੂੰ ਆ ਗਏ ਮਸਲਾ ਕਿ ਬੜੀ ਤਸ਼ਵੀਸ਼ ਹੋ ਗਈ ਉਹ ਤੋਂ ਪਹਿਲੇ ਵੀ ਐਸੀ ਸੂਰਤਾਂ ਮੌਜੂਦ ਸੀ ਕਿ ਵੀ ਕਿਸੇ ਵਕਤ ਵੀ ਕੋਈ ਇਹ ਮਸਲਾ ਐਸੇ ਪੈਦਾ ਹੋ ਸਕਦੇ ਨੇ ਪਤਾ ਚੱਲ ਰਿਹਾ ਕਿ ਅਸੀਂ ਵੀ ਜਿਹੜਾ ਸਾਡਾ ਜ਼ਿਲ੍ਹਾ ਏ ਮਤਲਬ ਕਿ ਲੁਧਿਆਣਾ ਇਹ ਨਹੀਂ ਆਇਆ ਤੇ ਕਿਉਂ ਤੋਂ ਪਹਿਲੇ ਜਲੰਧਰ ਸੀ ਫਿਰ ਅੱਗੇ ਅਬਰਤ ਸੀ ਜਿਹੜਾ ਲਾਹੌਰ ਦੇ ਨਾਲ ਬਿਲਦਸਰੀ ਹੈ ਜੀ ਸਾਡਾ ਜ਼ਿਲ੍ਹਾ ਦਰਦੀ ਨਾ ਵੀ ਆ ਲਾਹੌਰ ਅਬਰਤਨ ਜ਼ਿਲੰਦਰ ਤੇ ਫਿਰ ਲੁਧਿਆਣਾ ਤੇ ਉੱਥੇ ਅਸੀਂ ਫਿਰ ਮਤਲਬ ਆ ਕਿ ਉਹ ਜਿਹੜੇ ਕਰਾ ਨੂੰ ਅਸੀਂ ਜਦੋਂ ਆਏ ਤੇ ਸਾਡੇ ਵੱਲ ਸਾਹਿਬ ਨੇ ਸਾਡੀ والدہ ਨੇ ਬਾਣੇ ਉਹਨੇ ਨੇ ਸਮਾਨ ਨੂੰ ਸਵਾਲਾ ਸ਼ੁਰੂ ਕਰ ਦਿੱਤਾ ਆਪਣੇ ਘਰ ਨੂੰ ਤੇ ਬੱਚਿਆਂ ਨੂੰ ਕਿਹਾ ਵੀ ਇਹਨਾਂ ਨੂੰ ਭੇਜ ਦਿਓ ਹਣੇ ਬਸੇ ਭੇਜ ਦਿਓ ਕਿਉਂਕਿ ਰਾਜਾ ਜਿਹੜਾ ਪਟਿਆਲੇ ਦਾ ਸੀ ਰਾਜਾ ਸਿੱਖ ਉਹਨੇ ਅਮਨੋ ਮਾਨ ਰੱਖਿਆ ਸੀ ਆਪਣੀ ਰਿਆਸਤ 'ਚ ਜਿਹੜਾ ਕਿ ਬਾਦ ਦੇ ਵਿੱਚ ਹੋਮਨ ਨਹੀਂ ਸੀ ਰਿਆ ਲੇਕਿਨ ਉਸ ਵੇਲੇ ਉਹਨੇ ਅਮਨ ਰੱਖਿਆ ਸੀ ਕੋਈ ਕਿਸੇ ਨੂੰ ਮਤਲਬ ਰਾਤ ਨਹੀਂ ਪਾ ਸਕਦਾ ਤੇ ਅਸੀਂ ਜਿਹੜੇ ਨਾ ਬੈਨੂ ਯਾਦ ਹੈ ਸਾਡੇ ਜਿਹੜੇ ਸਨ ਜਿਹੜਾ ਘਰ ਸੀ ਉਹ ਪੱਕਾ ਸੀ ਉਸ ਮੱਲੇ 'ਚ ਵੱਲ ਤੋਂ ਅੱਛਾ ਕਾਰੋਬਾਰ ਸੀ ਉਪਨ ਦੇ ਚਛੇਸ ਬਤਲਾ ਕੇ ਖਾਨਦਾਨ ਸਾਡਾ ਛਕ ਖਾਣਾ ਪੀਣਾ ਸੁਣਨ ਬੰਧਿਆ ਜਾਂਦਾ ਸੀ ਤੇ ਵਾਲ ਸਾਬ ਖੇੜੀ ਤੋਂ ਜਿਹੜੇ ਸਨ ਨਿਕਲ ਕੇ ਉਹ ਮੁxtਲਫ ਮੀਆਂ ਵਾਲੀ ਗਏ ਹੈ ਜੀ ਪੰਜਾਬ ਦਾ ਮੀਆਂ ਵਾਲੀ ਵਾਲਾ ਇਲਾਕਾ ਉੱਥੇ ਉਹਨਾਂ ਨੇ ਕੋਈ ਕੰਮ ਕੀਤਾ ਬਾਬਲ ਨਗਰ ਰਹਿ ਫਿਰ ਹੀ ਮਿਆਰਾ ਪਾਕਿਸਤਾਨ ਬਣ ਤੋਂ ਪਹਿਲੇ ਦੀ ਰੀਮਿਆਰ ਖਾ ਨਹੀਂ ਰਹਿ ਸਨ ਨੇਰੋਂ ਦੇ ਟੇਕੇ ਲੰਦੇ ਹੁੰਦੇ ਸਨ ਬਿਲਡਿੰਗਾਂ ਦੇ ਮਤਲਬ ਇਹਨਾਂ ਨੂੰ ਸ਼ਿਲਟ ਕੱਢਣੀ ਜਦੋਂ ਲੈ ਨਹਿਰ ਬੰਦ ਹੋਣੀ ਤੇ ਆ ਜਿਹੜੀ ਜੇਲ ਹੈ ਇਹਨਾਂ ਟੇਕਾ ਵੀ ਅੱਬਾ ਜੀ ਕੋਲ ਸੀ ਵਾਲਸਾ ਕੋਲ ਇਹ ਤਾਂ ਪਾਕਿਸਤਾਨ ਬਣਦੇ ਬਾਅਦ ਬਣੀ ਹੈ ਨਾ ਲੇਕਿਨ ਪਹਿਲੇ ਦੀ ਮੈਂ ਗੱਲ ਕਰਨਾ ਉਤੋਂ ਪਤਾ ਚੱਲੇਗਾ ਵੀ ਅਸੀਂ ਰੀਮਾਰਕ ਕਿਵੇਂ ਪਹੁੰਚੇ ਮੈਂ ਇਸ ਵਾਸਤੇ ਜ਼ਿਕਰ ਕਰ ਦਿੱਤਾ ਖੈਰ ਜੀ ਉਹ ਤੇ ਖੇੜੀ ਦੇ ਵਿੱਚ ਆਪਣੇ ਪਿੰਡ 'ਚ ਵਾਲਸਾ ਦੇ ਵਾਲਦਾਨ ਹਾਲਾਂਕਿ ਉਹ ਸਮਾਨ ਸਾਰਾ ਘਰ ਦੇ ਅੰਦਰ ਪਿਆ ਸੀ لیکن انہوں نے ترتیب دے کے سمیٹھنا شروع کر دیا۔ کرنسی جڑی اس پکے مکان چ پئی سی اوتھے ایک ہے سیڑ۔ اوتھوں چوکے نال کچا مکان سی اولے چ بنی سی او ایک ذخیرے واسطے کہ جڑا مطلب ہے کہ چھوٹی جی کھڑکی لگی سی اودے ہی کانے ٹرانسفر کیتی۔ میں بھی لگا رہیا۔ اودے جگال بن کرنگ دے وچ کوئی جڑے ایسے کوئی ویلیویبل چیزاں سن۔ ہے جی۔ او بھی میرا خیال ہے کہ شاید ਇਦੇ ਲੋਕ ਆਤੀਆਂ 2 ਅਸੀਂ ਤਾਂ ਚਲੇ ਗਏ ਸ਼ਾਮ ਦਾ ਵੇਲਾ ਸੀ ਸੂਰਜਾ ਚੁੱਪ ਚੁਕੇ ਸੀ ਜੇ ਨਿਕਲੇ ਬੱਸੀ ਵਾਸਤੇ ਹੁਣ ਤੁਸੀਂ ਹੰਦਾ ਵਾ ਕਰੋ ਅਸੀਂ ਜਦੋਂ ਸ਼ਾਮ ਨੂੰ ਨਿਕਲਨੇ ਆ ਬੱਸੀ ਵਾਸਤੇ ਹਨੀਫ ਨਾਰੂ ਦਾ ਵੀ ਸਾਰੇ ਜਿਹੜੇ ਸਾਡੇ ਖਜ਼ਨ ਉਹਨਾਂ ਦੇ ਭਾਈ ਸਾਜੀ ਤੇ ਹੁਣ ਤੁਸੀਂ ਇਹ ਸੋਚੋਗੇ ਵੀ ਅਸੀਂ ਸਾਨੂੰ ਕੋਈ ਅਸੀਂ ਖੌਫ ਤਾਂ ਹੈ ਸੀ ਕਿ ਬਈ ਤੇ ਪਿੰਡ ਤੇ ਹਮਲਾ ਹੋਣਾ ਲekin rasse juge sanu ka matlab ke koi har sa pesh aa sakda hai ethi koi gal nahi si assi ukhadey othe pahunch gaye othe apna rishtedara kol ja ke walde te walda othe hi reh gaye ha ji pind de ch acha othe vich dusre din oh aande ne walde te walsab cycle hun sade kol honda si cycle ਇੱਕ ਵਕਤ ਸੀ ਕਿ ਮੇਰੇ ਵਾਲਦ ਸਾਬ ਜਿਹ ਬਸਾਂ ਸਨ ਉਥੇ ਬਸਾਂ ਚਲਾਉਂਦੇ ਸਨ ਉਹ ਬਤਰਾ ਕੇ ਕਿਹੜੀ ਸਵੇਰ ਜਿਹੜੀਆਂ ਟਰਾਂਸਪੋਰਟ ਤੇ ਮੇਰੇ ਵਾਲਦ ਸਾਬ ਫਿਰ ਰੀਨਰ ਘਰੋਂ ਛੋੜ ਗਏ ਸਨ ਹਮੇਸ਼ਾ ਲਈ ਉਹ ਪਾਖੜਾ ਥੇ ਪਾਖੜੇ ਜਿਹੜੇ ਡੈਮ ਬਣਦਾ ਪਿਆ ਸੀ ਉਥੇ ਦਾ ਟਿਕਾ ਲੈ ਲਿਆ ਜਾ ਕੇ ਹੈ ਤੇ ਉਥੇ ਮੈਂ ਪਾੜਾਂ ਦੇ ਮੈਂ ਵੀ ਜਾਂਦਾ ਹੁੰਦਾ ਸੀ ਵਾਲਦ ਸਾਬ ਨਾਲ ਤੇ ਉਥੇ ਮਤਲਬ ਆ ਕੇ ਜਿਹੜੀ ਡਾਇਨਾਮਾਈਟ ਮਾਰ ਕੇ ਤੇ ਬਲਾਸਟ ਕਰਦੇ ਸਨ ਪਹਾੜਾ ਨੂੰ ਤੋੜਨ ਲਈ ਡੈਮ ਵਾਸਤੇ ਜਗ੍ਹਾ ਬਣਾਉਣ ਲਈ ਤੇ ਉਹ ਪੱਥਰ ਚੁੱਕ ਲਿਆਉਂਦੇ ਸੀ ਵਾਲ ਸਭ ਉਹਨਾਂ ਦੇ ਵਿੱਚ ਨਾ ਲੋਂਦੇ ਸੋ ਡਾਇਮੰਡ ਛੋਟੇ ਛੋਟੇ ਮੈਂ ਵੀ ਉੱਥੇ ਗਿਆ ਤੇ ਉੱਥੇ ਫਿਰ ਮਤਲਬ ਆਗੇ ਜਿਹੜਾ ਖੂਬਸੂਰਤ ਪਾਣੀ ਖੂਬਸੂਰਤ ਪਹਾੜ ਸ਼ਹਿਰ ਰੋਪੜ ਪਹਿਲਾ ਸ਼ਹਿਰ ਸੀ ਜਿਹੜਾ ਉੱਤੇ ਤੇ ਅਸੀਲ ਰਹਿਤ ਰਿਆਸ ਜ਼ਿਲ੍ਹਾ ਬਸਿਦੀ ਤਹਿਸੀਲ ਸੀ ਰੋਪੜ ਉਹ ਤੋਂ ਵੀ ਸਾਡੇ ਰਿਸ਼ੇ ਕਰ ਰਹੇ ਨੇ ਸਾ ਫਸਲਾਕੇ ਚ ਉੱਥੋਂ ਅਸੀਂ ਮੇਰੇ ਵਾਲਦ ਸਾਹਿਬ ਦੂਸਰੇ ਦਿਨ ਗਲੀ ਦੀ ਨੁਕਰ ਤੇ ਜਿਹਦੇ ਸਾਹਮਣੇ ਬਿਪਲੀ ਸੀ ਖੁੱਲੀ ਜਗ੍ਹਾ ਸੀ ਫਿਰ ਮੇਰਾ ਇੱਕ ਦੋ ਸਿੱਖ ਰਹਿੰਦਾ ਸੀ ਮੇਰੇ ਵਾਲਦ ਸਾਹਿਬ ਦਾ ਦੋਸਤ ਸੀ ਉਹ ਉਹ ਸਾਡੀ ਅੱਗੇ ਗਲੀ ਸਾਡੇ ਮੁਸਲਮਾਨਾਂ ਦੇ ਮਕਾਨ ਸਨ ਉਸ ਨੁਕਰ ਤੇ ਪਹਿਲੇ ਉਹ ਸਿੱਖ ਦਾ ਮਕਾਨ ਆਉਂਦਾ ਸੀ ਤੁਲਸੀ ਸਿੰਘ ਤੇ ਉਹਦੇ ਬੱਚੇ ਸਾਡੇ ਨਾਲ ਪੜਦੇ ਸਨ ਹਾਂਜੀ ਉਹਦਾ ਪੁੱਤਰ ਵੀ ਇੱਕ ਫੌਜ ਵਿੱਚ ਸੀ ਤੇ ਉਹਦੀ ਇੱਕ ਵੀਵੀ ਸਾਰੇ ਘਪਸ਼ਪ ਜਿਵੇਂ ਇੱਕ ਫੈਮਿਲੀ ਹੁੰਦੀ ਆ ਤੇ ਪਿੰਡ ਸਾਰਾ ਬਹੁਤ ਜਾ ਚੁੱਕਿਆ ਸੀ ਨਿਕਲ ਚੁੱਕੇ ਸਾਰੇ ਲੋਕੀ ਕੋਈ ਕੋਈ ਟਮਟਾਵਾ ਰਹਿ ਗਿਆ ਸੀ ਤੇ ਮੇਰੀ ਫੁੱਫੀ ਮੇਰੇ ਇੱਕ ਰਿਸ਼ਤੇ ਦੇ ਵਿੱਚ ਦਾਦਾ ਹਾਂਜੀ ਮਤਲਬ ਕਿ ਦਾਦੇ ਦੇ ਕੋਈ ਭਰਾ ਹੋਣ ਇਹਨੇ ਕਿਹਾ ਤੇ ਹਨੀਫ ਨਾਰੂ ਦੇ ਵਾਲਾ ਸਾਹਿਬ ਇਹ ਕਹਿੰਦੇ ਅਸੀਂ ਨਹੀਂ ਜਾਣਾ ਹਨੀਫ ਨਾਰੂ ਦੇ ਵਾਲਾ ਸਾਹਿਬ ਆਪਣੇ ਆਪ ਨੂੰ ਕਾਂਗਰਸੀ ਕਹਿੰਦੇ ਸਨ ਹਾਂਜੀ ਜਿਹੜੀ ਪਹਿਲੇ ਜੰਗਲ ਦੀ ਲੜਾਈ ਵੀ ਸਨ ਤੇ ਉਹ ਕਹਿੰਦੇ ਵੀ ਅਸੀਂ ਕਿਤੇ ਕਾਰ ਛੱਡ ਕੇ ਨਹੀਂ ਜਾਣਾ ਜਿਹੜੀ ਫੁੱਫੀ ਸੀ ਸਾਡੀ ਮਰੀਮ ਉਹ ਕਹਿਣ ਲੱਗੀ ਵੀ ਮੇਰਾ ਭਰਾ ਇੱਥੇ ਤੇ ਮੈਂ ਵੀ ਨਹੀਂ ਜਾਣਾ ਹਾਲਾਂਕਿ ਵਾਲਾ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਸਾਈਕਲ ਤੇ ਪਹਿਲੇ ਛਾਡ ਆਂਦਾ ਹਾਂਜੀ ਤੇ ਉਹ ਤਿਆਰ ਨਾ ਹੋਏ ਅੱਛਾ ਹੁਣ ਜਦੋਂ ਵੱਲ ਸਾਹਿਬ ਸਾਈਕਲ ਲੈ ਕੇ ਨਿਕਲੇ ਕਰੋ ਹੈਜੀ ਹਰ ਚੀਜ਼ ਨੂੰ ਤਾਲਾ ਛਾਲਾ ਲਾ ਕੇ ਕੁੱਟਰਾਂਕਾਂ ਸ਼ਾਂਗਾਂ ਨੂੰ ਇਧਰ ਉਧਰ ਕਰਕੇ ਵੀ ਮਹਿਫੂਜ਼ ਰਹਿਣਗੇ ਤੇ ਉਹ ਜਿਹੜੇ ਉੱਥੇ ਜਿਹੜਾ ਤੁਲਸੀ ਸਿੰਘ ਸੀਦਾ ਉਹਨੇ ਗੱਪਾਂ ਜਿਹੜੇ ਹੋਰ ਵੀ ਬੰਦੇ ਬੈਠੇ ਸਨ ਉਹਨੇ ਵੱਲ ਸਾਹਿਬ ਨੂੰ ਗੱਲਾਂ ਦੇ ਲਾਤਾ ਹੁਣ ਵੱਲ ਸਾਹਿਬ ਨੂੰ ਨਾ ਦੱਸੇ ਵੀ ਨਿਕਲ ਜਾਓ ਵੀ ਆਵਲਾ ਹੋਣਾ ਤੇ ਹੀ ਡਿਡ ਸੇ ਦੈਟ ਹਾਂਜੀ ਤੇ ਖੈਰ ਉਥੋਂ والدہ ਜਿਹੜੀ ਸੀ ਨਾ ਬੋਤਲਾ ਉੱਥੇ ਨੁਕਰ ਤੇ ਸੜਕ ਤੇ ਵੀ ਗੁਜ਼ਾਰ ਕਰ ਰਹੀ ਸੀ ਆਉਣ ਤੇ ਚੱਲੀ ਐ ਸੀ ਹਾਂਜੀ ਬੀਗ ਲੈਡੀ ਬੀਗ ਹੋਰ ਤਾਂ ਹਾਂਜੀ ਉਹ ਮਰਦਾਂ ਚ ਨਹੀਂ ਸੀ ਘੜੀ ਆ ਜੀ ਉਹ ਜਦੋਂ ਵਾਲ ਸਾਬ ਨਾ ਆਏ ਉਹਨੇ ਮਤਲਬ ਵਾਲ ਸਾਬ ਨੂੰ ਆ ਕੇ ਉਹਨੂੰ ਕੋਤਪੋਜੀ ਤੇ ਕਾ ਕਿ ਬੱਚੇ ਚਲੇ ਗਏ ਨੇ ਤੁਸੀਂ ਮਤਲਬ ਕਿ ਇੱਥੇ ਹੈ ਜੀ ਤੇ ਮਤਲਬ ਕਿ ਬੜੀ ਸਖਤੀ ਨਾਲ ਉਹਨਾਂ ਨੂੰ ਉਹ ਵਾਲ ਨਿਕਲ ਪੇ ਸਾਈਕਲ ਤੇ ਫਿਰ ਵਾਲ ਸਾਬ ਦਾਦੇ ਨੇ ਗਏ ਇੱਕ ਪਿੰਡ ਆ ਨਾ ਉਹ ਰਾਂਝਾ ਦਾ ਪਿੰਡ ਸੀ ਸਾਰਾ ਉਹ ਸਾਰੇ ਜਿਹੜੇ ਮੇਰੇ ਕਲਾਸ ਫੈਲੋ ਵੀ ਸਨ ਉੱਥੇ ਸਾਡੇ ਪਿੰਡ ਮਿਡਲ ਸਕੂਲ ਚ ਪੜ੍ਹਦੇ ਸਨ ਹੈ ਜੀ ਤੇ ਉੱਥੋਂ ਸਾਡੇ ਕਲਾਸ ਫੈਲੋ ਵੀ ਸਨ ਉਹਨਾਂ ਨੇ ਕੱਟ ਕੀਤਾ ਉੱਥੇ ਉਹ ਕਹਿੰਦੇ ਜਿਓ ਜਿਓ ਰੁਕ ਜਾਓ ਤੁਸੀਂ ਤੇ ਇੱਥੇ ਮੁਕਾਬਲਾ ਹੋਣਾ ਤੇ ਸਾਡੇ ਕੋਲੇ ਬਦੂਕਾ ਵੀ ਆਇਦਾ ਹਾਲ ਸਭ ਨਾ ਰੁਕੇ ਉਹ ਨਿਕਲ ਪਏ ਅੱਛਾ ਉਹ ਉਹਨਾਂ ਨੇ ਰਸਤਾ ਮੁxtਲਫ ਲਿਆ ਬਰਸੀ ਸੀ ਲੇਕਿਨ ਉਹ ਬਾਰਡ ਵੱਲ ਗਿਆ ਨੇ ਸਮਝਿਆ ਵੀ ਸ਼ਾਇਦ ਸੇਫ ਇੱਕ ਰਸਤੇ ਜ ਕੋਈ ਆਸਾ ਵਾਕਿਆ ਨਾ ਹੋ ਜਾਏ ਉੱਥੇ ਫਿਰ ਬਾਰਡ ਤੇ ਹਮਲਾ ਹੋਇਆ ਸੀ ਬੜੇ ਲੋਕ ਭਰੇ ਸਨ ਸਿੱਕਾਂ ਨੇ ਮਾਰਤੇ ਸਨ ਜਿਹੜੇ ਮੈਂ ਆਪਣੇ ਦੋਸਤਾਂ ਕੰਨਿਆਂ ਨੂੰ ਉੱਥੇ ਬਸੀ ਹਸਪਤਾਲ 'ਚ ਵਿਜ਼ਿਟ ਵੀ ਕੀਤਾ ਸੀ ਜ਼ਖਮੀ ਪੈਸਾ ਖੈਰ ਉਹ ਮੇਰੇ ਵਾਲ ਸਾਹ ਵਾਲਦਾ ਪਹੁੰਚ ਗਏ ਉੱਥੇ ਸੇਫਲੀ ਛੋਟਾ-ਬੋਟਾ ਸਾਮਾਨ ਨਾਲ ਰੱਖ ਕੇ ਸਾਈਕਲ ਦੇ ਉੱਤੇ ਇੱਥੇ ਮੈਂ ਇੱਕ ਪੁਆਇੰਟ ਬਣਾ ਮੈਂ ਕਹਿਣਾ ਇੱਥੇ ਦੱਸਣਾ ਚਾਹਣਾ ਇੱਕ ਗੱਲ ਮੈਂ ਜਦੋਂ ਮੇਰੇ ਵਾਲ ਸਾਹ ਦੇ ਵਾਲਦਾ ਸਾਰੇ ਸਾਮਾਨ ਨੂੰ ਸਹੀ ਤਰ੍ਹਾਂ ਰੇਂਜ ਕਰਕੇ ਆਪਣੇ ਐਵੇਂ ਲਾ ਰਹਿ ਸਨ ਦੂਸਰੇ ਕਮਰਿਆਂ ਚ ਤੇ ਕਣਗਨ ਉਥੇ ਚੁੱਕੇ ਉਥੇ ਲਾਰੇ ਸਨ ਹਾਂਜੀ ਕੀ ਇਹਦਾ ਮਤਲਬ ਉਹਨਾਂ ਨੇ ਸੋਚਿਆ ਸੀ ਅਸੀਂ ਵਾਪਸ ਆਵਾਂਗੇ ਹੋਰ ਕੀ ਹੋ ਸਕਦਾ ਹੈ ਮਤਲਬ ਇਹ ਨਹੀਂ ਸੀ ਵੀ ਸਾਨੂੰ ਇੱਥੇ ਉਹਨੇ ਮਤਲਬ ਕਿ ਸਾਡੇ ਵਾਸਤੇ ਹਮੇਸ਼ਾ ਲਈ ਸਾਨੂੰ ਇੱਥੋਂ ਮਤਲਬ ਕਿ ਅਸੀਂ ਜਾ ਰਹੇ ਹਾਂ ਇਹ ਬਿਲਕੁਲ ਹੈ ਜੀ ਲੇਕਿਨ ਉਥੇ ਬਸੇ ਪਹੁੰਚੇ ਦੂਦੇ ਦਿਨ ਖਬਰ ਪਹੁੰਚ ਗਈ ਜੀ ਉਹ ਤਾਂ ਮਤਲਬ ਕਿ ਲੁੱਟ ਲੈਣੇ ਕਰ ਸਾਰੇ ਹਾਂਜੀ ਔਰ ਚੀਜ਼ ਲੁੱਟੀ ਗਈ ਹੈ ਔਰ ਮਤਲਬ ਆ ਕਿ ਬਾਹਰ ਦਿੱਤੇ ਨੇ ਜਿਹੜੇ ਬੰਦੇ ਉੱਥੇ ਹੈ ਨਹੀਂ ਸੀ ਲਿਖਲੇ ਉਹਨਾਂ ਨੂੰ ਤਾਇਏ ਨੂੰ ਮੇਰੇ ਨੂੰ ਹਨੀਵ ਨਾਰੂਦ ਦੇ ਵੱਲ ਸਾਹਿਬ ਨੂੰ ਫਿਰ ਜਿਹੜੀ ਸਾਡੀ ਫੁੱਫੀ ਸੀ ਮਰੀਮ ਫਿਰ ਉਹ ਸਾਡੇ ਜਿਹੜੇ ਮਤਲਬ ਆ ਕਿ ਸਿੰਧ ਚੋਂ ਸੈਟਲ ਨੇ ਹੈ ਜੀ ਉਹਦੋਂ ਫਤਫੂਤ ਹੋ ਗਏ ਨੇ ਮੇਰੇ ਜਿਹੜੇ ਖਜ਼ਨ ਸਣ ਉਹਨਾਂ ਦੇ ਮੁਨਸੀ-ਮੁਨਸੀ ਉਹਨਾਂ ਨੂੰ ਕਹਿੰਦੇ ਸਨ ਹੈ ਜੀ ਤੇ ਪੜ੍ਹੇ ਲਿਖੇ ਲੋਕ ਸਨ ਉਹਦੋਂ ਕੋ ਘਾਟੀ ਹੁੰਦੇ ਸਨ ਤੇ ਉਹਨਾਂ ਸਾਰਿਆਂ ਨੂੰ ਮਾਰ ਕੇ ਉਹਨਾਂ ਨੇ ਅੱਛਾ ਅਗਲਾਤੀ ਸੀ ਤੇ ਵਾਲ ਸਾਹਿਬ ਦੀ ਜਿਹੜੀ ਹਾਲਤ ਸੀ ਉਹ ਕਾਫੀ ਮਤਲਬ ਆ ਦੀ ਉਹ ਸਦਮੇ ਤੋਂ ਨੇ ਸਨ ਦੇਖੋ ਜੀ ਇੱਕ ਸਾਰੀ ਜ਼ਿੰਦਗੀ ਦੀ ਪੂੰਜੀ ਬੜਾਈ ਤੇ ਬੇਟੀਆਂ ਦੇ ਜਿਹੇ ਦੂਸਰੇ ਜਮਾ ਕੀਤੇ ਹੈ ਜੀ ਹੋਰ ਇਹ ਕਿ ਮੇਰੇ ਵਾਲ ਸਾਹਿਬ ਖਾਸ ਤੌਰ ਤੇ ਮਤਲਬ ਕਿ ਉਹਨਾਂ ਨੇ ਕੋਈ 200 ਪਲੇਟ ਬਣਾਈ ਸੀ ਹੈ ਜਿਹਨੂੰ ਕੋਈ ਕਲੀ ਹੁੰਦੀ ਰਹਿੰਦੀ ਸੀ ਉਥੇ ਉਹ ਟੋਗਰਾ ਜਾਂ ਬਜ਼ਾਰ ਚੈਣੀ ਨਾਲ ਰਬਾਈ ਦਾ ਨਾਲ ਹੀ ਹੁੰਦਾ ਸੀ ਮੁਹਰ ਕਲੀ ਉਹ ਕਿਸੇ ਨੂੰ ਲੋੜ ਤੋਂ ਵਿਆਹ ਸ਼ਾਦੀ ਤੇ ਹੁਲੇ ਜਾਂਦੇ ਸਨ 200 ਪਲੇਟ ਜਿਵੇਂ ਸ਼ਾਦੀ ਹੁੰਦੀ ਸੀ ਕਿਸੇ ਦੀ ਪਿੰਡ ਵਿੱਚ ਫਿਰ ਸਾਰੇ ਪਿੰਡ ਜਾਂਦੇ ਸਨ ਉਹਨਾਂ ਬਿਸਤਰ ਤੇ ਮੰਜੀਆਂ ਇਕੱਠੇ ਕਰਦੇ ਸਨ ਬਰਾਤ ਵਾਸਤੇ ਹੈ ਤੇ ਉਹ ਨੰਬਰਦਾਰ ਦਾ ਡੇਰਾ ਹੁੰਦਾ ਸੀ ਉਹ ਵੀ ਕੋਈ ਪਿੰਡ ਦਾ ਰਾਹੀ ਹੁੰਦਾ ਸੀ ਨੰਬਰਦਾਰ ਹੈ ਤੇ ਉੱਥੇ ਮਤਲਬ ਕਿ ਡਾ ਪਿਪਲੀ ਥੱਲੇ ਨਾਲ ਜਗ੍ਹਾ ਹੋਣੀ ਦਿਨ ਅੰਦਰ ਸੌਣਾ ਤੇ ਇਸ ਕਿਸਮ ਦੀ ਸੂਰ ਹੈ ਸੂਰਤੀয়াল ਉਹ ਮਤਲਬ ਆ ਕਿ ਦੇਖੋ ਨਾ ਇਹਦੇ ਵਿੱਚ ਮਨ ਇਹ ਬਤਲਾ ਕਿ ਉਹ ਕਿ ਵੀ ਅਸੀਂ ਵਾਪਸ ਆਵੋਗੇ ਵਾਪਸ ਕੀ ਆਣਾ ਫਿਰ ਉੱਥੇ ਅਸੀਂ ਵਸੀ ਰਹਿ ਹੈ ਜੀ ਤੇ ਵਸੀ ਅਸੀਂ ਫਿਰ ਇੱਕਦਮ ਦੇਖਿਆ ਅਸੀਂ ਸਾਡੇ ਗ੍ਰਿਸ਼ਰ ਹਾਰਸਾਣ ਉਹ ਤੇ ਖੇੜੀ ਦੇ ਜਿਹੜੇ ਫੌਜ ਸਨ ਮੇਰੇ ਭਾਈ ਸਣ ਉਸ ਵੇਲੇ ਫੌਜ ਵੱਡੇ ਭਾਈ ਉਹ ਬੰਨੂ ਸਣ ਜਿਹੜਾ ਪਾਕਿਸਤਾਨ ਬਣ ਗਿਆ ਸੀ ਉਹ ਬੰਨੂ ਛੋਣੀ ਸਨ ਤੇ ਉਹ ਅੰਗਰੇਜ਼ ਇੰਡੀਆ ਛੋਣੀ ਹੁੰਦੇ ਸ਼ਾਇਦ ਉਹ ਵੀ ਆ ਜਾਂਦੇ ਉਹ ਜਿਹੜੇ ਉਹਨਾਂ ਨਾਲ ਨਾਮ ਇਬਰਾਹਿਮ ਸੀ ਉਹ ਜਿਹੜੇ ਬਦਲਾ ਕੇ ਉਹ ਬਸੇ ਪਹੁੰਚ ਗਏ ਫੌਜੀ ਗੱਡੀ ਨਾਲ ਪੂਰੀ ਨਾਲ ਉਹਦੇ 65 ਇਹਨਾਂ ਨਾਲ ਹੈ ਜੀ ਉਹ ਗੰਨਾ ਚੰਨਾ ਉਹਨਾਂ ਨੇ ਟਰੱਕਾਂ ਦੇ ਉੱਤੇ ਹੈ ਜੀ ਬਦਲਾ ਕੇ ਜੋ ਸੜਕਾਂ ਦੇ ਜਾਂਦੇ ਸਨ ਉਹਨਾਂ ਦੇ ਸਾਹਮਣੇ ਹੁੰਦਾ ਸੀ ਵੀ ਫੌਜੀ ਗੱਡੀ ਜਾ ਰਹੀ ਹੈ ਉਹਨਾਂ ਕੋਲ ਮਤਲਬ ਕਿ ਕੋਈ ਹਮਲਾ ਨਾ ਕਰੇ ਵੀ ਗੱਡੀ ਤੇ ਉਹ ਅਸੀਂ ਉਸ ਦੇ ਵਿੱਚ ਮਤਲਬ ਟਰੱਕ ਦੇ ਬਹਿ ਗਏ ਹੁਣ ਉਹ ਸਾਡਾ ਰਿਸ਼ਤੇਦਾਰ ਸੀ ਅਸੀਂ ਉਹਨੂੰ ਪੁੱਛਿਆ ਅਸੀਂ ਵੀ ਚੱਲੀਏ ਤਾਂ ਆਲਮੋਸਟ ਅਸੀਂ ਮਤਲਬ ਤੱਕੋ ਤੋ ਅਸੀਂ ਬਹਿ ਗਏ ਉਹਦੀ ਤੇ ਫੌਲੀ ਨੇ ਬੈਣਾ ਹੀ ਸੀ ਉਹ ਮਤਲਬ ਕਿ ਡਰੈ ਪਹਿਲੇ ਉਹ ਪਿੰਡ ਗਿਆ ਉਹ ਮਤਲਬ ਪੂਰੀ ਜਿਹੜੀ ਹੁਗਾਰਸੀ ਆਰਮੀ ਦੀ ਪਲਟੂਨ ਉਹ ਲੈ ਕੇ ਪਿੰਡ ਗਿਆ ਉਹ ਤੇ ਨੇ ਕਿਹਾ ਵੀ ਇੱਥੇ ਤਾਂ ਸਮਸਾਨ ਪਿਆ ਹੈ ਜੀ ਇੱਥੇ ਤਾਂ ਮਰਮੂਰ ਛੱਡੇ ਨੇ ਲੋਕੀ ਗੁਜਲਾ ਵੀ ਛੱਡੇਗਾ ਤੇ ਉਹ ਫਿਰ ਉੱਥੇ ਬੱਸੀ ਆਇਆ ਉਹ ਬੱਸੀ ਜਦੋਂ ਪਹੁੰਚਿਆ ਉਹਨੇ ਉਹਨੇ ਮਤਲਬ ਕਿ ਸਸੀ ਜਿਹੜੇ ਵੀ ਅਨੀਵ ਨਾਲ ਸਾਡੀ ਵਾਲੀ ਦੂਸਰੀ ਜਿਹੜੀ ਉਹਦੇ ਟੱਕਰ 'ਚ ਬੈ ਗਈ ਉਹ ਜਲੰਧਰ ਚੌਨੀ ਸਾਨੂੰ ਲਿਆ ਰਸਤੇ 'ਚ ਬਦਲਾ ਕੇ ਗਈ ਫੁਲਸਾਨ ਸੜਕਾਂ ਕੋਈ ਬਦਲਾ ਕੇ ਕੁਛੇ ਖਾਰੇ ਅਪਰੋਚ ਕੀਤਾ ਕਿ ਵੀ ਉੱਥੇ ਕੋਈ ਬੋਤਲਵਾਰ ਰੁਕੇ ਨੇ ਕਿਹਾ ਹੈ ਹਾਂਜੀ ਵੀ ਇਹ ਮਿਲਟਰੀ ਸ਼ਾ ਸਾਡੀ ਮਦਦ ਕਰੇ ਵੀ ਸਿੱਖ ਨੇ ਉਹਨਾਂ ਨੇ ਇਨਕਾਰ ਕਰ ਦਿੱਤਾ ਜੀ ਉਹ ਅਸੀਂ ਫੇਰ ਆ ਕੇ ਕੁਝ ਦਿਨ ਪਤਾ ਨਹੀਂ ਹਫਤਾ ਅੱਗ ਉਹਨਾਂ ਨੇ ਸਾਡੇ ਟੈਂਟ ਲਾ ਦਿੱਤਾ ਹੈ ਜੀ ਉੱਥੇ ਚੌਨੀ ਦੇਚ ਜਲੰਧਰ ਚੌਨੀ ਦੇਚ ਉੱਥੇ ਜਿਹੜਾ ਉਹ ਟੈਂਟ ਉਹਨੇ ਲਾਇਆ ਤੇ ਨਾਲ ਹੀ ਇੱਕ ਬਿਲਡਿੰਗ ਵੀ ਸੀ ਉੱਥੇ ਬੇਸ਼ੁਮਾਰ ਜਿਹੜੇ ird gir ਦੇ ਮੁਸਲਮਾਨ ਸਨ ਨਾ ਉਹ ਆਪਣੇ ਘਰਾਂ ਨੂੰ ਛੱਡ ਕੇ ਉੱਥੇ ਪੈਸਣ ਪੂਜੇ ਪੈਸਣ ਹੈ ਜੀ ਤੇ ਉੱਥੇ ਹੀ ਖਾਣਦੇ ਸਨ ਉੱਥੇ ਡੱਟੀ ਕਰਦੇ ਸਨ ਉੱਥੇ ਸਾਰਾ ਸਾਰਾ ਉੱਥੇ ਹੀ ਰੋਟੀ ਖਾਂਦੇ ਸਨ ਤੋਂ ਉਹਨਾਂ ਰੋਟੀ ਯੂਟੀ ਬਦਲਾ ਕੇ ਉਧਰੋਂ ਆਇਦਰੋਂ ਬੈ ਬਦਲਾ ਹੁਣ ਨਹੀਂ ਦੋਹੰਦੇ ਕਿ ਕੌਣ ਸਰਵ ਕਰਦਾ ਸੀ لیکن وہ مل جاندی سی ادھر ادھر لے ਲੰਦੇ ਸਨ ਇਲਾਕੇ ਚੋਂ ਕਿ ਚੌਣੀ ਜੀ ਤਾਂ ਮਤਲਬ ਆ ਕਿ ਫਜ਼ਾਬ ਸੂਦ ਕੋਈ ਨਹੀਂ ਸੀ ਨਾ ਤੇ ਫਿਰ ਉੱਥੇ ਜਿਹੜੀਆਂ ਕਪੂਰਤਲਾ ਨੇੜੇ ਸੀ ਉੱਤੇ रियासत थी ਉਹ ਕਪੂਰਤਲਾ रियासत ਦੀ ਦੀ ਸੀ இந்து ਨੂੰ ਵਾਪਸੀ ਉੱਥੇ ਤੇ ਉਹ ਉਹ ਮਤਲਬ ਆ ਕਿ ਉੱਥੇ ਜਿਹੜੇ ਮੁਸਲਮਾਨ ਸਨ ਜਾਂ ਮੁਸਲਮਾਨ ਸੀ ਕੋਈ ਨਹੀਂ ਉਹ ਸ਼ਾਹੀ ਖਾਨਦਾਨ ਦੀਆਂ ਮਤਲਬ ਨਵਾਬ ਦੀ ਫੈਮਿਲੀ ਦੀ ਤਾਂ ਉਹ ਹੋਰ ਜ਼ਿਆਦਾ ਉਹ ਜਿਹੜੀ ਬਿਲਡਿੰਗ ਸੀ ਉਹਦੇ ਵਿੱਚ ਉਹਦੇ ਵਿੱਚ ਬਕੀਮ ਸਨ ਤਬਾਨੂੰ ਯਾਦ ਹੈ ਕਿ ਸਾਨੂੰ ਇੱਕ ਦੋ ਦਿਨਾਂ ਉਹਨਾਂ ਰੋਟੀ ਦਿੱਤੀ ਫੌਜੀਆ ਨੇ ਟੈਂਟ ਸਾਡਾ ਲੱਗਿਆ ਸੀ ਟੈਂਟ ਦਾ ਉਹ ਤੇ ਨਾਲ ਹੀ ਨਲਕਾ ਸੀ ਉੱਥੇ ਸਾਨੂੰ ਸਾਨੂੰ ਬਸ ਸਹੂਲਤ ਮਿਲ ਗਈ ਪਾਣੀ ਦੀ ਨਹੀਂ ਉੱਥੇ ਲੈਣ ਲੱਗੀ ਹੁੰਦੀ ਸੀ ਨਾਲ ਕੇ ਅੱਗੇ ਅਸੀਂ ਨਾਲ ਕੈਂਪ ਜਿਹਾ ਸੀ ਤੇ ਫੌਜੀ ਵਾਲੇ ਸਾਹਿਬ ਨੂੰ ਲੈ ਗਏ ਨਾਲ ਦੇ ਪਿੰਡ ਕਿਧਰੇ ਉਹ ਤੋਂ ਕਣ ਖਰੀਦੀ ਹਾਂਜੀ ਫਿਰ ਪਿਆਈ ਉਹ ਫਿਰ ਅਸੀਂ ਆਪਣੀ ਰੋਟੀ ਆ ਪਕਾਉਣ ਲੱਗ ਗਏ ਹਾਂਜੀ ਤੇ ਇਸ ਤਰ੍ਹਾਂ ਦਾ ਬਤਲ ਲੱਗੇ ਫਿਰ ਜਿਹੜਾ ਅਸੀਂ ਜਲੰਧਰ ਉਹ ਚੋਣੀ ਚੰਦਨ ਗੁਜ਼ਾਰੇ ਤੇ ਉੱਥੋਂ ਫਿਰ ਅਸੀਂ ਸਾਨੂੰ ਪਤਾ ਚੱਲਿਆ ਕਿ ਉਹਨੂੰ ਟਰੇਨ ਜਾਣੀ ਹੈ ਪਾਕਿਸਤਾਨ ਮਾਲ ਜਿਹਨਾਂ ਸਮਾਨ ਨੂੰ ਜਿਹੜੇ ਰੱਖਿਆ ਹੁੰਦਾ ਉਹ ਚਤੂਰੀ ਹੁੰਦੀ ਗੰਜਾ ਜੀ ਮਾਲ ਗੱਡੀ ਜਾਣੀ ਹੈ ਪਾਕਿਸਤਾਨ ਕੁ ਪਾਕਿਸਤਾਨ ਨੂੰ ਕੋਈ ਬਤਲ ਲੱਗੇ ਹੋ ਸ਼ਾਇਦ ਉਹਨਾਂ ਦੇ ਇੱਥੇ ਚਾਹੀਏ ਜਾਂ ਕੀ ਆ ਸੀ ਹਾਂਜੀ ਇਹ ਸਾਮਾਨ ਉਹਦੇ ਚ ਕੁਝ ਹਿੱਸੇ ਚਾਹ ਜਿਹੜਾ ਪਾਕਿਸਤਾਨ ਨੂੰ ਭੇਜਣਾ ਸੀ ਉਹ ਫਿਰ ਅਸੀਂ ਉਹਦੇ ਵਿੱਚ ਬਹਿ ਗਏ ਸਾਰੇ ਉਹ ਸਾਨੂੰ ਲਾਹੌਰ ਲਿਆ ਜੀ ਹੈ ਤੇ ਉਹ ਲਾਹੌਰ ਅਸੀਂ ਮਤਲਬ ਆ ਕੇ ਫਿਰ ਜਦੋਂ ਐਂਟਰ ਹੋਏ ਕੁਰਤਾਕਾਰ ਸਾਨੂੰ ਮਤਲਬ ਖਾਣੇ ਛਾਣੇ ਜੇ ਚਾਵਲ ਛੂਲ ਲਿਆ ਕੇ ਕਿ ਵੀ ਇਹਨਾਂ ਨੂੰ ਮਤਲਬ ਭੁੱਖੇ ਹੋਣੇ ਨੇ ਵੀ ਚਾਵਲ ਛਾਵਲ ਦਈਏ ਉਹਦੇ ਵਿੱਚ ਹੈ ਕਿ ਜਿਹੜਾ ਖੇੜੀ ਤੋਂ ਲੈ ਕੇ ਤੇ ਜਿਹੜਾ ਲਾਹੌਰ ਤੱਕ ਸਫ਼ਰ ਹੈ ਜਿੱਥੇ ਕਿ ਪਹਿਲੀ ਸਾਡੀ ਰਾਤ ਹੈ ਉਹ ਅ ਮਤਲਬ ਕਿ ਜਿਹੜਾ ਵਾਲਟਰ ਕੈਂਪ ਵਾਲਟਰ ਹੈ ਜੀ ਉੱਥੇ ਆਉਂਦਾ ਫਿਰ ਸਾਡਾ ਬੈਲੇ ਲੋਕੀ ਜ਼ਮੀਨ ਦੇ ਉੱਤੇ ਟੱਟੀ ਪਈ ਹੈ ਕਾਂ ਦੇ ਉੱਤੇ ਹੈ ਜੀ ਤੇ ਜਿਹੜਾ ਮਤਲਬ ਕਿ ਸਫ਼ਰ ਹੈ ਸਾਡਾ ਹੁਣ ਖੇੜੀ ਤੋਂ ਸਾਰਾ ਉਹੀ ਲੈ ਕਪੜੇ ਪਾਇਆ ਸਭ ਇਹਨੇ ਪਾਇਆ ਸਨ ਅਸੀਂ ਉਥੋਂ ਹੂੰ ਤੇ ਹੋਰ ਕੋਈ ਜ਼ਰੂਰਿਆ ਤੇ ਛੋਟੀਆਂ ਛੋਟੀਆਂ-ਮੋਟੀਆਂ ਮੈਨੂੰ ਨਹੀਂ ਯਾਦ ਵੈ ਛੋਟੂ ਹੋਣੀਆਂ ਨੇ ਮਤਲਬ ਕਿ ਜੋੜੀ-ਬਟੀ ਆ ਤੇ ਇੱਥੇ ਮਤਲਬ ਕਿ ਹੁਣ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਖਤਮ ਕਰੀਏ अच्छा असी फिर खैर लाहौर लाहौर पहुंच गए लाहौर के कैंपेस सानू मतलब गया थी रात गुज़ारी हां जी एक औरत बिचारी रो रही थी कल्ली औदा वाली बात भी कोरी थी ते ओ बिचारी बैंड बैंड कर रही थी वो वो पुत्र नज़ीर थोनू गोलियां बजतीयां सी थोनू वर्षे बजदे सामने हां जी ओदे सामने कत्ल हुए ओदे बच्चे दूसरे जान है जी ਚਲੋ ਫਿਰ ਲਾਹੌਰ ਦੀਆਂ ਯਾਦਾਂ ਅਗਲੀ ਕਵਿਡਿਅਤ ਕਰਾਂਦੇ ਹਾਂ ਹਾ ਖੇੜੀ ਨੌ ਸਿੰਘ ਤੋਂ ਸਮਝੋ ਤੁਸੀਂ ਲੁਧਿਆਣੇ ਤੋਂ ਲਾਹੌਰ ਪਹੁੰਚ ਗਏ ਹਾ ਓਕੇ ਜੀ ਨਾਜ਼ਰੀ ਲੁਧਿਆਣੇ ਤੋਂ ਲਾਹੌਰ ਤੱਕ ਦੀ ਰਿਪੋਰਟ ਤੁਹਾਨੂੰ ਪੇਸ਼ ਕੀਤੀ ਡਾਕਟਰ ਅਸलम ਜ਼ਾਰੋ ਸਾਹਮਣੇ ਤੇ ਹੁਣ ਲਾਹੌਰ